ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਹਾਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਸੋ ਸਾਡੇ ਨਾਲ ਅੱਜ ਮੌਜੂਦ ਨੇ ਪ੍ਰਲਾਦ ਸਿੰਘ ਜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਪੰਜਾਬ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਾਰੇ ਹੋਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਕੀ ਤੁਹਾ ਕੀ ਮੰਗਾ ਨੇ ਤੁਹਾਡੀਆਂ ਕੀ ਕਹਿਣਾ ਚਾਹੁੰਦੇ ਹੋ ਸਾਡੀਆਂ ਅਸੀਂ ਇਹ ਲਾਇਸੈਂਸ ਰਿਨਿਊ ਕਰਾਉਣ ਲਈ ਮਹੀਨੇ ਦੋ ਮਹੀਨੇ ਤੋਂ ਘਰ ਹੀ ਬੈਠੇ ਆਂ ਨਾ ਤਾਂ ਅਸੀਂ ਗੱਡੀ ਚਲਾ ਸਕਦੇ ਆਂ ਜੀ ਨਾ ਅਸੀਂ ਸਾਡਾ ਇਹ ਲਾਇਸੈਂਸ ਰਿਨਿਊ ਹੋ ਰਿਹਾ ਜੀ ਜੀ 2009 ਸੰ ਦਾ ਲਾਇਸੈਂਸ ਸਾਡਾ ਬਣਿਆ ਹੋਇਆ ਜੀ ਇਸ ਲਾਇਸੈਂਸ ਨੂੰ ਰਿਨਿਊ ਕਰਨ ਵਾਸਤੇ ਜੀ ਸਾਡੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਵੀ ਤੇ ਉਹ ਮਲੋੜ ਦੇ ਕੋਲ ਇੱਕ ਮਊਆਣਾ ਸੈਂਟਰ ਹੈ ਜਿੱਥੇ ਡਰਾਈਵਰਾਂ ਨੂੰ ਟ੍ਰੇਨਿੰਗ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਜੀ ਉਹ ਸਰਟੀਫਿਕੇਟ ਲੈਣ ਵਾਸਤੇ ਸਾਨੂੰ ਇੰਨੀ ਕੁ ਮੁਸ਼ਕਲ ਆ ਰਹੀ ਹੈ 460 ਰੁਪਏ ਫੀਸ ਦੀ ਜਗ੍ਹਾ ਸਾਨੂੰ 1500 ਰੁਪਏ ਫੀਸ ਭਰਨੀ ਪੈ ਰਹੀ ਹੈ 460 ਦੀ ਫੀਸ ਹੈ ਉੱਥੇ ਭਰੀ ਨਹੀਂ ਜਾਂਦੀ ਆਨਲਾਈਨ ਅਸੀਂ ਪੜੇ ਨਹੀਂ ਹੋਏ ਸਾਡੇ ਤੋਂ ਭਰੀ ਨਹੀਂ ਜਾਂਦੀ ਭਰੀ ਨਹੀਂ ਜਾਂਦੀ ਭਰ ਨਹੀਂ ਸਕਦੇ ਅਸੀਂ ਦਲਾਲ ਦੇ ਥਰੂ ਭਰਾਉਨੇ ਆ ਦਲਾਲ ਕਹਿੰਦਾ ਜੀ ਅੱਜ ਟਾਈਮ ਲੈ ਕੇ ਮਿਲੂ ਤੁਹਾਨੂੰ ਕੱਲ ਮਿਲੂ ਪਰਸੋਂ ਮਿਲੂ 15 ਦਿਨ ਨੂੰ ਮਿਲੂ ਨਾ ਤਾਂ ਕੋਈ ਸਾਡੂ ਟਾਈਮ ਹੀ ਮਿਲਦਾ ਉੱਥੇ ਵੀ ਕਾਡ ਸਰਟੀਫਿਕੇਟ ਮਿਲਣਾ ਤੇ ਨਾ ਹੀ ਸਾਨੂੰ ਉਹ ਸਰਟੀਫਿਕੇਟ ਹੀ ਮਿਲ ਰਿਹਾ ਅੱਜ ਮੈਂ ਖੁਦ ਉੱਥੇ ਫੋਨ ਕਰਿਆ ਮੇਰੇ ਕੋਲੇ ਉਹਨਾਂ ਦਾ ਨੰਬਰ ਕਿਤੋਂ ਲਿਆ ਮੈਂਨੇ ਮਹੂਆਨੇ ਸੈਂਟਰ ਦਾ ਉਹ ਕਹਿੰਦੇ ਜੀ ਤੁਸੀਂ ਪੇਜ ਤੇ ਅਪਲੋਡ ਕਰਕੇ ਦੀ ਸਾਨੂੰ ਆਈਡੀ ਨੰਬਰ ਦੱਸੋ ਉਹ ਕਿਸੇ ਤੋਂ ਆਈਡੀ ਨੰਬਰ ਬਣਵਾ ਕੇ ਫਿਰ ਉਹਨਾਂ ਨੂੰ ਫੇਰ ਫੋਨ ਕਰਿਆ ਜਦੋਂ ਮੌਕੇ ਤੇ ਫੋਨ ਦੇ ਸੁਣ ਰਿਹਾ ਸਾਨੂੰ ਨਾਲ ਦੀ ਨਾਲ ਡੇਟ ਕਿਉਂ ਨਹੀਂ ਦਿੰਦਾ ਹੋਵੇ ਇੰਨੀ ਤਰੀਕ ਨੂੰ ਬਾਈ ਤੁਸੀਂ ਆ ਜਿਓ ਕਹਿੰਦਾ ਜੀ ਅਗਲੇ ਹਫਤੇ ਤੁਹਾਡੇ ਕੋਲੇ ਮੈਸੇਜ ਆਊਗਾ ਤੁਹਾਨੂੰ ਦੱਸ ਦਿੱਤਾ ਜਾਊਗਾ ਪਤਾ ਨਹੀਂ ਅਗਲਾ ਹਫਤਾ ਆਉਣਾ ਹੈ ਕਿ ਨਹੀਂ ਆਉਣਾ ਦੂਸਰੀ ਸਾਡੀ ਸਰਕਾਰ ਨੂੰ ਬੇਨਤੀ ਹੈ ਜਦ ਹੋਰ ਸਟੇਟਾਂ ਦੇ ਵਿੱਚ ਜਦ ਲਾਗੂ ਨਹੀਂ ਹੈਗਾ ਸਰਟੀਫਿਕੇਟ ਵਾਲਾ ਤੇ ਸਾਡੀ ਕੱਲੀ ਸਟੇਟ ਦੇ ਵਿੱਚ ਕਿਉਂ ਲਾਗੂ ਹੈ ਗਰੀਬ ਬੰਦੇ ਰੋਟੀ ਸਾਡ ਗੱਡੀ ਚਲਾ ਕੇ ਹੀ ਮਿਲਣੀ ਹੈ ਜੇ ਸਾਡੇ ਕੋਲ ਲਾਇਸੈਂਸਰ ਨਹੀਂ ਉਹ ਨਹੀਂ ਹੁੰਦਾ ਸਾਡਾ ਟਰੱਕ ਦਾ ਕਲੇਮ ਨਹੀਂ ਮਿਲਦਾ ਤੇ ਸਾਨੂੰ ਇੰਨੀ ਮੁਸ਼ਕਲ ਆ ਰਹੀ ਹੈ ਇਹ ਮਗਵਾਨਾ ਸੈਂਟਰ ਬੰਦ ਕੀਤਾ ਜਾਵੇ ਜਿਵੇਂ ਅਦਰ ਸਟੇਟਾਂ ਦੇ ਵਿੱਚ ਲਾਇਸੈਂਸਰ ਨਹੀਂ ਹੁੰਦਾ ਉਵੇਂ ਸਾਡਾ ਲਾਇਸੈਂਸਰ ਨਹੀਂ ਹੋਇਆ ਜਾ ਕੀਤਾ ਜਾਵੇ ਅਦਰ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੈਗਾ ਇਸ ਤਰ੍ਹਾਂ ਦਾ ਨਹੀਂ ਹੈ ਜੀ ਅੱਜ ਸਵੇਰੇ ਲਾਇਸੈਂਸਰ ਨਿਊ ਕਰਾਉਣ ਜਾਓ ਮੈਡੀਕਲ ਕਰਾਓ ਆਪਣਾ ਸਾਰਾ ਕੁਝ ਕਰਾਓ ਤੇ ਆਪਣਾ ਲਾਇਸੈਂਸ ਦੇ ਆਓ ਤੇ ਲਾਇਸੈਂਸਰ ਨਹੀਂ ਹੋਗੇ ਤੁਹਾਨੂੰ ਮਿਲ ਜਾਂਦਾ ਸਾਡੀ ਸਟੇਟ ਦੇ ਵਿੱਚ ਇਹ ਮਗਵਾਨਾ ਪੂਰੇ ਪੰਜਾਬ ਦੇ ਵਿੱਚ ਬੈਕਵਰਡ ਏਰੀਆ ਦੇ ਵਿੱਚ ਕਮਲੋੜ ਦੇ ਕੋਲੇ ਸਟੈਂਟਰ ਹੈ ਜਿੱਥੇ ਜਾਣ ਲਈ ਉਹ ਪਹਿਲਾਂ ਦਿੱਕਤ ਦਾ ਕਾਰਨ ਹੈ ਬੱਸਾਂ ਦਾ ਪ੍ਰਬੰਧ ਨਹੀਂ ਰੇਲਾਂ ਬੰਦ ਪਈਆਂ ਨੇ ਜੇ ਰੇਲਾਂ ਕੋ ਚੱਲਦੀਆਂ ਨੇ ਕਿਰਾਇਆ ਹੀ 7-800 ਹਜ਼ਾਰ ਕਿਰਾਇਆ ਲੱਗ ਜੂ ਹਜ਼ਾਰ ਉੱਤੇ ਰਹਿਣ ਦਾ ਲੱਗ ਜੂ ਸਰਕਾਰ ਆਪ ਜਾ ਕੇ ਦੇਖੇ ਵੀ ਉੱਥੇ ਸਾਨੂੰ ਕਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਆ ਅਸੀਂ 20-25-25 ਸਾਲ 30 ਸਾਲ ਪੁਰਾਣੇ ਡਰਾਈਵਰਾਂ ਸਾਨੂੰ ਹੁਣ ਵਾਰੀ ਤੁਸੀਂ ਕਿੰਨੇ ਵਾਰੀ ਰੀਨਿਊ ਕਰਾ ਚੁੱਕੇ ਹੋ ਜੀ ਮੈਂ ਮਊਆ ਨੇ ਦੋ ਵਾਰੀ ਜਾਇਆ ਆ ਜੀ ਹੁਣ ਮੈਂ ਤੀਜੀ ਵਾਰੀ ਜਾਣਾ ਜੀ ਉੱਥੇ ਸਾਲ ਦਾ ਹੁੰਦਾ ਜੀ ਸਾਡੀ ਸਟੇਟ 'ਚ 3 ਸਾਲ ਹੁੰਦਾ ਜੀ ਬਾਕੀ ਸਟੇਟਾਂ 'ਚ 5-5 ਸਾਲ ਦਾ ਹੁੰਦਾ ਜੀ ਜੀ ਦੂਸਰੀ ਗੱਲ ਜਿਆਦਾ ਸਾਡਾ ਲਾਇਸੈਂ ਸਰਕਾਰ ਸਾਨੂੰ ਜਮਾ ਕਰਕੇ ਕੋਈ ਰਜਗਾਰ ਦੇ ਜੇ ਅੱਜ ਐਕਸੀਡੈਂਟ ਹੋ ਜਾਏ ਜੀ ਤੁਹਾਨੂੰ ਜੋ ਫੀਸ ਤੁਸੀਂ ਕਹਿ ਰਹੇ ਜੀ ਨਾ ਫੋਨ ਕਰਿਆ ਮੇਰੇ ਕੋਲੇ ਮੌਜੂਦ ਆ ਜਿਹੜੇ ਤੇ ਫੋਨ ਕਰਿਆ ਮੈਂ ਤੁਹਾਨੂੰ ਫੋਨ ਨੰਬਰ ਵੀ ਆਪਣੇ ਫੋਨ ਤੋਂ ਨਿੱਜੀ ਤੋਂ ਕੀਤਾ ਹੋਇਆ ਉਹ ਜਿਹੜਾ ਉੱਥੇ ਮੁੰਡਾ ਬੋਲਿਆ ਫੋਨ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਅਗਲੇ ਹਫ਼ਤੇ ਦੱਸ ਦੂੰਗਾ ਮੈਂ ਕਹਾ ਕਾਕਾ ਸਾਨੂੰ ਕੋਈ ਡੇਟ ਦੱਸ ਦੇ ਤੁਹਾਡੇ ਕੋਲੇ ਕਹਿੰਦਾ ਜੀ ਮੈਸੇਜ ਆ ਜਾਊਗਾ ਸਾਨੂੰ ਜੇ ਮੈਸੇਜ ਸਾਨੂੰ ਪਤਾ ਹੀ ਨਹੀਂ ਲੱਗਣਾ ਸਾਨੂੰ ਆਈਡੀ ਖੋਲਣੀ ਨਹੀਂ ਆਉਂਦੀ ਸਾਡੇ ਕੋਲ ਇੱਕ ਕੰਪਿਊਟਰ ਹੈ ਨਹੀਂਗਾ ਜੇ ਸਾਡੀਆਂ ਸਰਕਾਰਾਂ ਨੇ ਸਾਨੂੰ ਐਂ ਲੁੱਟਦਾ ਸਾਧਨ ਬਣਾਉਣਾ ਫਿਰ ਤਾਂ ਪਹਿਲਾਂ ਵੀ ਇਹੀ ਸੀ ਹੁਣ ਵੀ ਇਹੀ ਹੈ ਤੁਸੀਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਜੋ ਸਰਕਾਰਾਂ ਦੇ ਅਸੀਂ ਕਹਿਣਾ ਮੰਗ ਕਰਦੇ ਆ ਇਹੋ ਜੀ ਆਈਟੀਆਈ ਨੂੰ ਬੰਦ ਕਰਨਾ ਚਾਹੀਦਾ ਜਿੱਥੇ ਕੋਈ ਫਾਇਦਾ ਨਹੀਂ ਸਰਕਾਰ ਇੱਕ ਦਿਨ ਆਪ ਜਾ ਕੇ ਦੇਖੇ ਉੱਤੇ ਵੀ ਉਹ ਟ੍ਰੇਨਿੰਗ ਦਾ ਕੋਈ ਫਾਇਦਾ ਸਾਨੂੰ ਇੱਕ ਕਮਰੇ ਦੇ ਵਿੱਚ 70 70 80 80 பசੀ ਬੰਦੇ ਹੁੰਦੇ ਆ ਟ੍ਰੇਨਿੰਗ ਵੇਲੇ ਉੱਥੇ ਸਾਨੂੰ ਪੜਾਇਆ ਜਾਂਦਾ ਪ੍ਰੈਕਟੀਕਲ ਉੱਥੇ ਕੋਈ ਹੈ ਨਹੀਂ ਪੜਾਇਆ ਜਾਂਦਾ ਪੜਾ ਕੇ ਸਾਨੂੰ ਦਾਅ ਦਿੱਤਾ ਜਾਂਦਾ ਵੀ ਆਹ ਅਗਲੇ ਦਿਨ ਸਰਟੀਫਿਕੇਟ ਦੇ ਦਿੰਦੇ ਨੇ ਔਰ ਮੈਂ ਹਿੰਦੁਸਤਾਨ ਦੇ ਵਿੱਚ ਪਹਿਲਾ ਇਹ ਸਰਟੀਫਿਕੇਟ ਦੇਖਿਆ ਜਿਹੜਾ ਰੀਜਨਲੀ ਜਮਾ ਹੁੰਦਾ ਨਹੀਂ ਕਰਾਉਣ ਵੇਲੇ ਬਾਕੀ ਸਿੱਟਿਆਂ ਦੇ ਵਿੱਚ ਕਾਇਦ ਜੱਭ ਵੀ ਨਹੀਂ ਹੈਗਾ ਹੋਰ ਕੋਈ ਵੀ ਸਰਟੀਫਿਕੇਟ ਆ ਜੋ ਕਿ ਪੜ੍ਹਾਈ ਸੰਬੰਧੀ ਹੈ ਕਾਸੇ ਸੰਬੰਧੀ ਹੈ ਉਹ ਸਰਟੀਫਿਕੇਟ ਉਹਦੀ ਫੋਟੋਕਾਪੀ ਜਮ੍ਹਾਂ ਹੋਊਗੀ ਟੈਸਟ ਟੋਕ ਅਰੀਜਨਲੀ ਜਮ੍ਹਾਂ ਹੋ ਜਾਂਦਾ ਵੀ ਇੱਕੋ ਵਾਰੀ ਵਾਸਤੇ ਵਨ ਟਾਈਮ ਵਾਸਤੇ ਬਣਦਾ ਸਾਡੀ ਮੰਗ ਹੈ ਇਹ ਮਊਆਣਾ ਬੰਦ ਕੀਤਾ ਜਾਵੇ ਜਾਂ ਸਾਨੂੰ ਸਰਟੀਫਿਕੇਟ ਦਵਾਏ ਜਾਣ ਤੇ ਸਾਡੇ ਲਾਇਸੈਂਸਰ ਨਿਊ ਕੀਤਾ ਜਾਣ ਅਸੀਂ ਸਰਕਾਰ ਤੁਹਾਡੇ ਮਤਲਬ ਸਟੇਟ ਵਾਈਜ਼ ਜਾਂ ਸ਼ਹਿਰ ਵਾਈਜ਼ ਜਾਂ ਅਲੱਗ-ਅਲੱਗ ਜਿਹੜੇ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਹੋਰ ਜਾਣੇ ਹੋ ਮਊਆਣਾ ਸਾਹਿਬ ਜਾਣੇ ਹੋ ਉੱਤੇ ਜਾ ਕੇ ਕਰਾਣਾ ਪੈਂਦਾ ਜੇ ਤੁਹਾਡੇ ਇੱਥੇ ਖੋਲ ਦੇਣ ਫਿਰ ਤੁਹਾਨੂੰ ਉਤਰਾਜ ਹੈ ਕੋਈ ਸਾਨੂੰ ਉਤਰਾਜ ਇਹ ਹੈ ਜਦ ਹੋਰ ਸਟੇਟਾਂ 'ਚ ਨਹੀਂ ਹੈਗਾ ਸਾਨੂੰ ਸਮਕੇ ਲੋਕ ਬਾਹਰ ਟਰੱਕ ਡਰਾਈਵਰ ਗੰਦੀਆਂ ਦੁਕਾਨਾਂ ਨੇ ਕੋਈ ਰਹਿਣ ਦਾ ਪ੍ਰਬੰਧ ਨਹੀਂ ਇੱਕ ਰਾਤ ਰਹਿਣਾ ਹੁੰਦਾ 150 200 ਰੁਪਈਆ ਅਸੀਂ ਆਮ ਘਰਾਂ ਵਾਲਿਆਂ ਨੂੰ ਪੁੰਜੇ ਵਣ ਦਾ ਦੇ ਕੇ ਆਉਨੇ ਆਂ ਚਾਹੇ ਸਾਡੇ ਉੱਤੇ ਆ ਜਾ ਕੋਈ चीज ਸਾਨੂੰ रात ਨੂੰ ਡੱਸ ਜੇ ਉਹਦਾ ਕੌਣ ਜਵਾਬਦਾਰ जवाबदार ਕੌਣ ਨਹੀਂ ਜਵਾਬਦਾਰ ਸਾਨੂੰ ਇਸ ਤਰੀ ਇਸ ਤੋਂ ਬਚਾਇਆ ਜਾਵੇ ਨੰਬਰ 2 ਸਾਡੇ ਜਿਹੜੇ ਪਰਮਿਟ ਨੇ ਨੈਸ਼ਨਲ ਪਰਮਿਟ ਸਰਕਾਰਾਂ ਕਹਿੰਦੀਆਂ ਨੇ ਆਨਲਾਈਨ ਨੇ ਜੀ 16 ਅਸੀਂ ਆਨਲਾਈਨ ਉਸ ਗਿੰਦ ਚੀਜ਼ ਨੂੰ ਗਣਦੇ ਆ ਵੀ ਬੈਂਕ ਤੇ ਜਾ ਤੇ ਸਾਡਾ ਪਰਮਟ ਆਟੋਮੈਟਿਕਰ ਨਹੀਂ ਹੋ ਜਵੇ ਜੇ ਉਹ ਕਰਾਉਣਾ ਹੀ ਦਲਾਲ ਨੇ ਆ ਸਾਡੇ ਤੋਂ 19300 ਰੁਪਇਆ ਲਿਆ ਜਾਂਦਾ ਤਾਂ ਸਾਡੇ ਲਈ ਉਹ ਕਾਹਦਾ ਆਨਲਾਈਨ ਆ ਸਾਡਾ ਤਾਂ ਪਹਿਲਾਂ ਵੀ ਦਲਾਲ ਕਰਾਉਂਦਾ ਸੀ ਹੁਣ ਵੀ ਦਲਾਲ ਹੀ ਕਰਾਉਂਦਾ ਸਾਡਾ ਸਾਡੀ ਸਾਨੂੰ ਪਹਿਲਾਂ ਹੀ ਟ੍ਰਾਂਸਪੋਰਟਰਾਂ ਨੂੰ ਕੁਝ ਨਹੀਂ ਬਚ ਰਿਆ ਗੱਡੀਆਂ ਸਾਡਾ ਜ਼ੀਰੋ ਕਮ ਹੋ ਗਿਆ ਡੀਜ਼ਲ ਮਹਿੰਗਾ ਹੋਣ ਕਰਕੇ ਟੋਲ ਟੈਕਸ ਮਹਿੰਗੇ ਹੋਣ ਕਰਕੇ ਸਰਕਾਰ ਸਾਡੇ ਲਾਇਸੈਂਸ ਕਰਨੀ ਧਿਆਨ ਦੇਵੇ ਸਾਡੇ ਲਾਇਸੈਂਸਰ ਨਿਊ ਕਰਾਵੇ ਤੇ ਹੈਵੀ ਲਾਇਸੈਂਸ ਬਣਨ ਦੀ ਪ੍ਰਕਿਰਿਆ ਚ ਸੋਧ ਕਰੇ ਤਾਂ ਕਿ ਕੋਈ ਹੋਰ ਹੈਵੀ ਲਾਇਸੈਂਸ ਬਣ ਡਰਾਈਵਰ ਬਣ ਸਕਣ ਹੁਣ ਹੈਵੀ ਲਾਇਸੈਂਸ ਨਾ ਹੋਣ ਕਰਕੇ ਅੱਧੀਆਂ ਕੰਪਨੀਆਂ ਦੇ ਵਿੱਚ ਗੱਡੀਆਂ ਖਾਲੀ ਖੜੀਆਂ ਨੇ ਜਿਹੜੀਆਂ ਮਾਲਕ ਦਿੰਦੇ ਨਹੀਂ ਕਲੇਮ ਇੰਸ਼ੋਰੈਂਸ ਫੇਲ ਹੋ ਜਾਂਦਾ ਜੇ ਲਾਇਸੈਂਸ ਨਾ ਹੋਵੇ ਹੁਣ ਅਸੀਂ 2 ਮਹੀਨੇ ਤੋਂ ਘਰ ਬੈਠੇ ਆਂ ਸਾਨੂੰ ਰੋਟੀ ਤੋਂ ਵੀ ਮਤਾਜ ਹੋਏ ਪਏ ਆ ਸਾਡੀ ਸਰਕਾਰ ਨੂੰ ਅਪੀਲ ਹੈ ਆ ਮੋਹਵਣਾ ਸੈਂਟਰ ਬੰਦ ਕੀਤਾ ਜਾਵੇ ਜਾਂ ਸਾਨੂੰ ਜਲਦੀ ਤੋਂ ਜਲਦੀ ਸਰਟੀਫਿਕੇਟ ਦਵਾਇਆ ਜਾਵੇ ਤਾਂ ਕਿ ਅਸੀਂ ਆਪਣਾ ਲਾਇਸੈਂਸ ਰਿਨਿਊ ਕਰਾ ਸਕੀਏ ਧੰਨਵਾਦ सो ਸੋ ਇਹਨਾਂ ਸਾਡੇ ਨਾਲ ਰੱਖਾ ਆਪਰੇਟਰ ਵੀਰ ਜੋ ਆਪਣੀਆਂ ਮੁਸ਼ਕਲਾਂ ਦੱਸੀਆਂ सो सरकार तो आम आदमी पार्टी तो ਪਾਰਟੀ ਤੋਂ ਸੀਐਮ ਭਗਵੰਤ ਸਿੰਘ ਮਾਨ ਤੋਂ ਅਪੀਲ ਕਰਦੇ ਆ ਇਹਨਾਂ ਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕੀਤਾ ਜਾਵੇ ਦੇਖਦੇ ਰਹੋ ਪੰਜਾਬੀ ਟੀਵੀ ਧੰਨਵਾਦ